हां जी सत श्री अकाल सब ਤੋਂ ਪਹਿਲਾਂ ਆਪਣਾ ਫਰਸਟ ਬਲੌਕ ਵਿਸਾਲ 435 19 ਮਾਡਲ ਤੇ 22 ਮਾਡਲ ਦੇਖਦੇ ਆ ਮਾਡਲ ਚ ਕੀ ਕੀ ਚੇਂਜ ਕੀਤਾ ਆਜੋ ਫਿਰ ਇਹ ਆ 19 ਮਾਡਲ ਲਾਸਟ ਮਾਡਲ ਇਹ ਆ 22 ਮਾਡਲ ਜਿਹੜੀ ਕੀ ਹਜੇ 10 ਦਿਨ ਹੋਏ ਨੇ ਆਈ ਨੂੰ ਸਭ ਤੋਂ ਪਹਿਲਾਂ ਤਾਂ ਇਹਦਾ ਚੈਂਬਰ ਦੇਖੋ ਨਵਾਂ ਮਾਡਲ ਆ ਇਹ 19 ਮਾਡਲ ਇਹਦਾ ਚੈਂਬਰ ਹੈਗਾ ਦੂਜਾ ਪੁਰਾਣੇ ਮਾਡਲ ਚ ਇਹ ਇਹਦੀਆਂ ਫਰੰਟ ਲਾਈਟਾਂ ਇਹ ਪੁਰਾਣਾ ਮਾਡਲ ਇਹਦੀ ਆ ਚੇਂਜ ਕਰਤੀ ਨਵੇਂ ਮਾਡਲ ਇਹ ਆ ਸਟਿੱਕਰਾਂ ਵਾਲਾ ਸਟਿੱਕਰਾਂ ਚ ਇਹ ਬਾਕੀ ਆਪਾਂ ਟਾਇਰ ਲੈਂਦੇ ਨੇ ਐਮ ਆਰ ਐਫ ਬੋਡੀ ਚੇਂਜ ਕਰਤੀ ਬਾਈ ਮਾਡਲ ਮੈਂ ਨਾ ਮੈਂ ਡੈਸ਼ ਬੋਰਡ ਚੇਂਜ ਦੇਖੋ ਨਵੇਂ ਮਾਡਲ ਚ ਪੇਂਟ ਸਾਰਾ ਪੱਠੀ ਪੇਂਟ ਆ ਬਹੁਤ ਸੋਹਣੀ ਲੁੱਕ ਬਣਾਤੀ ਆ ਇਹਦਾ ਕਟਰ ਖੜਾ ਬਾਕੀ LG ਦੀ ਲਾਈਟਾਂ ਲਾਤੀਆਂ ਸਾਰੀਆਂ ਲਾਲ ਹੀਨੋ ਇੰਜਣ 101 HP ਕਰ ਬੋ ਇਹ ਲਿ ਗਲਿੰਡਰ ਹੁਣ ਇੱਕ ਕਰਤਾ ਉਨੀ ਮਾਡਲ ਚ ਦੋ ਲਾਈਵ ਨੇ ਬਾਕੀ ਮਸ਼ੀਨ ਸੇਮ ਹੀ ਆ ਥੋੜਾ ਬੋਤਾ ਪੇਂਟ ਚ ਫਰਕ ਪਤਾ ਇੱਕ ਰੈਡੀ ਲੀਟਰ ਚੋਕ ਆਉਣ ਦੀ ਸਮੱਸਿਆ ਦੀ रेडिरेटर ਦੇ 19 ਮਾਡਲ ਦੇ ਹੈ नहीं, ਬਾਕੀ ਕਟਰ ਚ ਥੋੜਾ फर्क पाया, ਪਾਇਆ ਬਾਕੀ ਗਲਹੀ ਸੇ ਚ ਕਰਿਆ ਕੰਮ ਥੋੜਾ ਬੋਤਾ ਫਰਕ ਪਾਇਆ ਇਹ ਆਪਣੀ ਵੰਡਿੰਗ ਮਾਡਲ ਬਿਲਕੁਲ ਸਾਫ ਪਈਆ ਲੋਕਲ ਚੱਲੀ ਵੀ ਦੱਸਿਓ ਫਿਰ ਮਸ਼ੀਨ ਕਿਵੇਂ लगी ਉਨੀ ਮਾਡਲ ਇਹ अपनी बाई ਮਾਡਲ ਦਾ कटर ਇਹਦੇ ਆਪਾਂ ਨੇ ਕਟਰ मोटर ਮੋਟਰ ਲੱਤੀ ਇਹ ਕਾਲ ਆਤਾ ਇਹਨਾਂ ਨੇ ਫਾਈਬਰ ਦਾ ਪੁੜੀ ਟਾਕਤੀ ਇਹਦੇ ਨਾਲ ਇਹ ਆਪਣੀ 22 ਮਾਡਲ ਪ੍ਰੈਸਰ ਵੀ ਲਾਉਣਾ ਹਜੇ ਚਲਾਵਾਂਗੇ 20 ਦਿਨਾਂ ਤੱਕ ਫਿਰ ਲਾਹਾਂਗੇ ਇਹਨੂੰ ਵੀ ਬਾਕੀ ਹਿੱਸੇ ਦੇ ਲਾਤੇ ਪਹਿਲਾਂ ਕੀ ਧੀ ਨਾ ਚੁੱਲੇ ਤੇ ਲੋਡ ਪੈਦਾ ਦੀ ਜਾਦੇ ਉੱਚੀ ਨਹੀਂ ਮਿਟ ਪਾਉਂਦੇ ਤੇ ਜਿਆਦਾ ਇੱਕ ਵਿੱਚੋਂ ਦੇਖੋ ਇਹਦੇ ਸਟਾਲ ਵਕਰ ਬੈੱਡ ਸਾਰਾ ਕੁਝ ਸੈਟਿੰਗ ਕੀਤੀ ਹੋਈ ਆ एलईडी लाइट लाती ਵਿੱਚ ਵੀ ਆਕੀ ਨਮੀਆਂ ਲਟਾ एलईडी इंडिकेटर ਬੈਕ ਹਾਰਨ ਬਧੀਆ ਸਾਰੀ ਪੱਟੀ ਗਈ ਦਾ ਥੋੜਾ ਜਿਹਾ ਜਗਾ ਘੱਟ ਆ ਰਿਹਾ ਚਲੋ ਬਾਕੀ ਜਿੱਦੇ ਬਾਹਰ ਕੱਢਾਂਗੇ ਫਿਰ ਕਰਾਂਗੇ ਰਿਵਿਊ ਦੋਨਾਂ ਦਾ ਦੇਖავਾਂਗੇ ਚੱਲਦੀ ਅਗਲੇ ਬਲੌਗ ਵਿੱਚ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ